ਜੀ ਗੁਰਮukh ਪਿਆਰੇਓ ਦਰਸ਼ਨ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਬਹੁਤ ਜ਼ਿਆਦਾ ਇੱਕ ਮਸਲਾ ਪਖਿਆ ਹੋਇਆ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਜੋ ਬਚਨ ਕਹਿਆ ਸ਼ਸਤਰ ਰੱਖਣ ਦੇ ਉਹਨੇ ਤਾਂ ਲਸਾਂ ਸੀ ਗਿਆ ਇਹ ਤੜਪਤਾ ਇਦਾਂ ਪਈ ਦੁਨੀਆ ਵਿੱਚ ਇਦਾਂ ਪਤਾ ਨਹੀਂ ਸਿੱਖਾਂ ਨੇ ਨਜਾਇਜ਼ ਹੀ ਰੱਖ ਲੈ ਦੇਖੋ ਆਪ ਜੀ ਨੂੰ ਇੱਕ ਬੇਨਤੀ ਆ ਸਾਰਿਆਂ ਨੂੰ ਹੱਥ ਜੋੜ ਕੇ ਅਕਾਲ ਤਖਤ ਸਾਹਿਬ ਦਿੱਲੀ ਤੇ ਲਾਹੌਰ ਦੇ ਤਖਤੋਂ ਪਰਿਆ ਅਕਾਲ ਤਖਤ ਸਾਹਿਬ ਮਹਾਨ ਹੈ ਇਹ ਸਿੱਖ ਪੰਥ ਦੀ ਹੀ ਸ਼ਾਨ ਨਹੀਂ ਇਹ ਸਾਰੇ ਬਲਡ ਦੀ ਸ਼ਾਨ ਹੈ ਸਿੱਖ ਸ਼ਾਸਤਰ ਰੱਖ ਕੇ ਵੀ ਜ਼ੁਲਮ ਨਹੀਂ ਕਰਦਾ ਤੇ ਦੂਜੀ ਗੱਲ ਸਿੱਧੀ ਜੀ ਸੁਣ ਲਓ ਚਲੋ ਆ ਰਾਜਾ ਬੜਿੰਗ ਕਈਆਂ ਨੂੰ ਲੱਗੇ ਤੜਿੰਗ ਕਈ ਅੜਿੰਗ ਬੜਿੰਗ ਨਾ 3ਾਂ ਚੋਂ ਨਾ 13 ਚੋਂ ਨਾ ਆਪਣੇ ਖਿਡਾਰੀਆਂ ਚੋਂ ਨਾ ਸਪੇਅਰਾਂ ਚ ਐਵੇਂ ਮੂੰਹ ਚਾਕੇ ਜਿਹੜੇ ਗੱਲਬਾਤ ਸਤਿਕਾਰ ਸਹਿਤ ਤੁਸੀਂ ਸਾਰੇ ਹੀ ਸਤਿਕਾਰਯੋਗ ਤੇ ਵੀਰੋ ਜੇ ਲੀਡਰ ਲੀਡਰਾਂ ਨੂੰ ਕਹੋ ਵੀ ਛੱਡ ਦਿਓ ਸਾਰੇ ਸਿਕਿਉਰਟੀਆਂ ਤੁਹਾਡੇ ਕੋਲ ਹਥਿਆਰ ਹਥਿਆਰਾਂ ਵਾਲੇ ਚਾਰਚ ਫੇਰੇ ਆਪ ਤੁਸੀਂ ਹਥਿਆਰ ਰੱਖੋ ਤੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੁਕਮ ਕੀਤਾ ਉਹ ਰੱਖਣਾਂ ਅੱਛਾ ਦੂਜੀ ਗੱਲ ਆ ਜਿਹੜੇ ਪਰਿਵਾਰ ਨੇ ਮੈਨੂੰ ਇਹ ਗੱਲ ਦਾ ਪਤਾ ਵੀ ਜਿਹੜੇ ਕੱਟੜ ਕਾਂਗਰਸੀ ਹੋਣ ਕੱਟੜ ਜਾਨੀ ਕਿ ਜਿਹੜੇ ਸੈਂਟਰ ਦੇ ਦੇਖੋ ਜਿਹੜਾ ਵੀ ਰੰਧਾਵਾ ਥੋੜੀ ਆ ਤੁਸੀਂ ਵੀ ਚੰਗਾ ਗਿਆਨ ਰੱਖਦੇ ਆ ਜਿਹੜੇ ਸਪੀਕਰ ਨੇ ਕਲਤਾਰ ਸਿੰਘ ਸੰਧਵਾ ਸੰਧਵਾ ਰੰਧਾਵਾ ਗੱਲ ਤਾਂ ਥੋੜ੍ਹਾ ਜਿਹਾ ਭਲੀਖਾ ਜਾ ਸੁਣਿਓ ਪਰ ਉਹ ਜਦੋਂ ਸ਼ਾਸਤਰਾਂ ਦੀ ਗੱਲ ਕਰਦੀ ਮੈਂ ਸ਼ੇਅਰ ਕੀਤੀ ਉਹਨਾਂ ਦੀ ਉਹ ਵੀਰ ਨੇ ਪਾਈ ਸੀ ਪਪਲਪ੍ਰੀਤ ਸਿੰਘ ਨੇ ਮੈਂ ਸ਼ੇਅਰ ਤੇ ਅੱਜ ਵੀ ਉਹ ਬਿਆਨ ਤੇ ਖੜੇ ਹਾਂ ਪਰ ਜਦਨ ਤੁਸੀਂ ਅੱਜ ਕੁਰਸੀ ਤੇ ਬਹਿ ਗਏ ਗਊ ਦੀਆਂ ਪੂਛਾਂ ਸਿਰ ਤੇ ਮਰੋਂਦੇ ਖੜਦੇ ਇਸੇ ਕੀਆ ਇਹਦਾ ਇੰਨਾ ਬਿਨਾ ਕਰੋ ਔਰ ਦੂਜੀ ਗੱਲ ਦੇਖੋ ਜਦੋਂ ਲੱਗ ਰਿਆ ਸੀ ਹੁਣ ਪੀਨ ਖਤਮ ਹੋ ਰਿਹਾ ਕੰਮ ਚਲੋ ਸੱਚ ਦੇਰ ਆ ਤੁਹਾਡਾ ਜਿਹੜੇ ਗਾਇਕ ਸਾਹਿਬ ਭਾਈ ਸਾਹਿਬ ਤੁਹਾਡੇ ਤੇ ਤੰਜ ਕਸਣ ਦਾ ਤੁਸੀਂ ਉਹਤੇ ਤੰਜ ਕਸਦੇ ਸੀ ਉਹਨੂੰ ਅੱਜ ਮੌਕਾ ਮਿਲ ਗਿਆ ਮੌਕਾ ਤੁਸੀਂ ਦਿੱਤਾ ਕਿਸੇ ਨੇ ਨਹੀਂ ਦਿੱਤਾ ਤੇ ਆਪ ਸਭ ਨੂੰ ਬੇਨਤੀ ਆ ਛੱਡ ਦੇਣ ਸਾਰੇ ਲੀਡਰ ਸਿਕਿਉਰਟੀਆਂ ਸਾਰੇ ਪੰਜਾਬ ਵਾਲੇ ਆਮ ਲੋਕ ਉਹ ਉਹ ਵੀ ਇੰਡੀਆ ਦੀ ਯਾਰੋ ਅਕਾਲ ਪੁਰਖ ਦੀ ਫੌਜ ਹੁਣ ਸੁਣੋ ਤੁਹਾਨੂੰ ਤਾਂ ਹੁਕਮ ਕਰਦੀ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਆਇਆ ਕੋਈ ਦੁਨੀਆਂ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਿਧਾਂਤਾਂ ਦਾ ਵਿਰੋਧ ਕਰਦੇ ਹੋ ਗੱਲਾਂ ਲੰਬੀਆਂ ਹੋ ਜਾਣੀਆਂ ਅੱਜ ਇੰਨੀਆਂ ਕਹੀ ਕਰਨੀਆਂ ਸੀ ਪਰ ਇੱਕ ਚੇਤੇ ਰੱਖਿਓ ਜੇ ਤੇ ਜਥੇਦਾਰ ਨਹੀਂ ਬੋਲਦੇ ਪੰਜਾਬ ਵਾਲਿਓ ਆਪਾਂ ਕਿਹਨੇ ਬੋਲਦੇ ਨਹੀਂ ਜੇ ਬੋਲਦੇ ਆ ਫੇਰ ਖੜਦੇ ਅਕਾਲ ਤਖਤ ਸਾਹਿਬ ਇੱਕ ਮੈਂ ਅੱਜ ਸ਼ਰਿਆਂ ਇਹ ਬਾਦਲਾਂ ਦਾ ਕੱਲ ਤੱਕ ਆ ਨਹੀਂ ਇਹ ਅਕਾਲ ਤਖਤ ਤੇ ਆ ਧੰਗੁਰੂ ਹਰਗੋਬਿੰਦ ਸਾਹਿਬ ਸ਼ੈਨਸ਼ਾ ਦੋ ਜਹਾਨ ਇਹ ਅਕਾਲ ਤਖਤ ਆ ਅਕਾਲ ਦਾ ਵਾਹਿਗੁਰੂ ਦਾ बड़े ਕਹਿੰਦੇ ਨੇ ਫਲਾਨਿਆਂ ਦੇ ਜਥੇਦਾਰ ਨੂੰ ਵੀ ਮੈਨੂੰ ਤੈਨੂੰ ਵੀ ਕਈਆਂ ਨੂੰ ਵਈ ਅਸੀਂ ਆਕਾਲਪੁਰਖ ਬਾਈ ਗਰੂ ਦੇ ਆ ਅਸੀਂ ਸੱਚ ਦਾ ਸਾਥ ਦਿੱਤਾ ਤੇ ਦੇਣਾ ਤੇ ਤੁਸੀਂ ਵੀ ਕੰਨ ਖੋਲ ਕੇ ਸੁਣ ਲਓ ਸਾਨੂੰ ਕੋਈ ਅਤਰਾਸ ਨਹੀਂ ਅੱਜ ਦੇਖੋ ਉਹ ਕਿਹੜੀ ਕਾਛੀ ਦੇ ਵਿੱਚ ਕਾਂਛੀ ਦੇ ਵਿੱਚ ਕਿੰਨੀਆਂ ਮਸੀਤਾਂ ਸਾਰੀਆਂ ਆ ਅੱਜ ਵੀ ਉਹ ਯਾਰੋ ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ ਹਿੰਦੂ ਭਰਾਓ ਉਹ ਸਨਾਤਨੀ ਵੀਰੋ ਤੁਸੀਂ ਉਹਨਾਂ ਦੇ ਉਹਨਾਂ ਦੇ ਨਾਲ ਮੁਹੱਬਤ ਤਾਂ ਕਰਕੇ ਦੇਖੀ ਦੇਖੀ ਨਹੀਂ ਅਸੀਂ ਇਹ ਦੇਸ਼ ਵਿੱਚ ਦੇਖੋ ਦੁਕਾਨਦਾਰ ਸਾਡਾ ਦੇਖੋ ਉਧਰ ਹੁੰਦੀ ਜਾਂ ਇਧਰ ਹੁੰਦੀ ਰਾਮ ਰਾਮ ਤੇ ਉਧਰ ਅੱਲਾ ਹੀ ਅੱਲਾ ਦੋਵਾਂ ਪਾਸਿਆਂ ਤੋਂ ਰਹਿ ਗਿਆ ਸਾਡਾ ਖਾਲੀ ਬੱਲਾ ਉਹ ਮੁਸਲਮਾਨ ਭਰਾਓ ਅਤੇ ਤੁਹਾਨੂੰ ਵੀ ਵਾਸਤਾ ਕਿਉਂ ਮਾਰਦੇ ਹੋ ਜਾਂ ਜਿਹੜੇ ਮਾਰਦੇ ਨੇ ਸਿੱਖਾਂ ਨੂੰ ਉਹਨਾਂ ਨੂੰ ਕਿਉਂ ਨਹੀਂ ਫਾਹੇ ਟੰਗ ਦੇ ਕਿਉਂ ਨਹੀਂ ਉਹਨਾਂ ਦਾ ਉਹ ਪਾਕਿਸਤਾਨ ਵਾਲਿਓ ਉਹ ਤੁਸੀਂ ਸਾਡੀ ਜਿੰਦ ਜਾਨ ਹੋ ਅਸੀਂ ਤੁਹਾਡੇ ਨਾਲ ਵੱਧ ਪਿਆਰ ਕਰਨ ਇੱਧਰ ਵੀ ਮਰੀ ਜਾਈਏ ਉਧਰ ਵੀ ਮਰੀ ਜਾਈਏ ਇੱਧਰ ਹੱਦਾਂ ਤੇ ਸਰਦਾਂ ਤੇ ਜਿੱਦਣ ਇਹਨਾਂ ਕੋਲੋਂ ਗੱਲ ਨੰਗ ਜਾਂਦੀ ਆ ਉਦਣ ਅਸੀਂ ਲੜੀਏ ਪਰ ਇੱਕ ਤੁਹਾਨੂੰ ਮੈਂ ਗੱਲ ਦੱਸ ਦੇਣ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਹੁਤ ਵੱਡੀ ਕਲਾ ਵਰਤਣ ਲੱਗੀ ਆ ਸਮਾਂ ਦੇਖਿਓ ਹੁਣ ਚੇਂਜ ਹੁੰਦਾ ਤੇ ਮੈਂ ਸਿੰਘਾਂ ਨੂੰ ਇਹ ਗੱਲ ਕਹਿਣਾ ਤਿਆਰ ਬਰ ਤਿਆਰ ਹੋ ਮਹਾਰਾਜ ਦੇ ਸ਼ਾਸਤਰ ਰੱਖ ਲਓ ਉਹ ਹੌਲੀ ਹੌਲੀ ਸਿੰਘ ਸਾਹਿਬ ਨੇ ਲਿਸਾਨਸ ਵਾਲੇ ਕਿਹਾ ਸਾਰਾ ਕੰਮ ਹੁਣ ਦੱਸ ਕੇ ਥੋੜੀ ਕਰੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ